ਠੀਕ ਹੈ ਕਿਉਂਕਿ ਉਹਨਾਂ ਨੇ ਜਿਵੇਂ ਸਿਰਦਸਿਆ ਵੀ ਸਾਡੇ ਪਿੰਡ ਦੇ ਵਿੱਚ ਛਰੇ ਆਮ ਚਿੱਟਾ ਫਿਕਰਿਆਗਾ ਕੋਈ ਨਾਥੀ ਪੈ ਰਹੀ ਅਸੀਂ ਜਗਰਾਵਾਂ ਤੱਕ ਲੁਧਿਆਣੇ ਤੱਕ ਸਾਰੇ ਪ੍ਰਸ਼ਾਸਨ ਨੂੰ ਮੈਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਠੀਕ ਆ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਪੰਚਾਇਤੀ ਤੌਰ ਤੇ ਮਤਾ ਪਾਵਾਂਗੇ ਉਹਨਾਂ ਨੂੰ ਅਸੀਂ ਪਿੰਡ ਦੇ ਵਿੱਚੋਂ ਕੱਢਾਂਗੇ ਪਰ ਅਸੀਂ ਪੁਲਿਸ ਨਾਲ ਲੈ ਕੇ ਅਸੀਂ ਪਿੰਡ ਵਾਲੇ ਨੇ ਇਹ ਸੋਚਿਆ ਵੀ ਅਸੀਂ ਇੱਕ ਵਾਰੀ ਪਿੰਡ ਤੌਰ ਤੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਣਾ ਚਾਹਾਂਗੇ ਠੀਕ ਆ ਅਸੀਂ ਸਾਰੇ ਪਿੰਡ ਵਾਰਿਆਂ ਨੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਂਤੀ ਆ ਤੇ ਤਲਾਸ਼ੀ ਲੈਣ ਦੇ ਮੁਤਾਬਿਕ ਸਾਨੂੰ ਗਹਿਣੇ ਉਨਾਰੇ ਘਰ ਦੇ ਵਿੱਚੋਂ ਜੋ-ਜੋ ਬੰਦੇ ਆ ਉਹਨਾਂ ਨੂੰ ਦੇ ਕੇ ਗਏ ਆ ਉਹਨਾਂ ਦੇ ਜੁਐਲਰੀ ਦੇ ਨਾਲ ਪਰਚੀਆਂ ਨੇਗੀਆਂ ਸਾਡੇ ਕੋਲ ਠੀਕ ਆ ਨੰਬਰ ਦਿਓ ਤੇ ਇਹ ਆ ਉਹਨਾਂ ਦੇ ਬਿੱਡਾਂ ਦੇ ਵਿੱਚੋਂ ਪੈਸੇ ਮਿਲੇ ਆ ਸਾਨੂੰ ਪਤਾ ਹੀ ਨਹੀਂ ਹੈਗਾ ਕਿੰਨੇ ਕਿੰਨੇ ਕੋਈ ਗਿਣਤੀ ਨਹੀਂ ਆਵੀ ਉਸ ਤੋਂ ਬਾਅਦ ਸਾਨੂੰ ਤੇ ਇਹਦੇ ਵਿੱਚ ਸਾਨੂੰ 53 ਮਿਲੀਆ ਨੇ ਤੇ ਆਹ ਮੋਬਾਈਲ ਮਿਲੇ ਆ ਉਹਨਾਂ ਦੇ ਪੈਸੇ ਮਿਲੇ ਤੇ ਆਹ ਬਾਕੀ ਜਿਹੜੇ ਹੈਗੇ ਆ ਆ ਮੁੰਡੇ ਆਂਦੇ ਹੋਣਗੇ ਸਾਡੇ ਕੋਲ 53 ਪਰ ਇਹ ਆਜ ਤੇ ਪਰ ਇਹ ਕੋਲ ਪ੍ਰਸ਼ਾਸਨ ਜਿੰਨੇ ਇੱਥੇ ਵੀਰ ਲਾਈਵ ਹੋਇਆ ਹੋ ਰਿਹਾ ਸਾਰਿਆਂ ਨੂੰ ਬੇਨਤੀ ਆ ਕਿ ਸਾਡੀ ਇਹ ਮੰਗ ਸਰਕਾਰ ਤੱਕ ਪਹੁੰਚਾਈ ਜਾਵੇ ਵੀ ਅਸੀਂ ਪਿੰਡ ਵਾਲੇ ਨੇ ਹੁਣ ਸਬੂਤ ਵੀ ਦੇਤੇ ਆ ਹਲਕੇ ਦਾਖੇ ਦਾ ਦੇ ਮੜਿਆਣੀ ਵਿੱਚੋਂ ਸਬੂਤ ਦੇਤੇ ਆ ਜਿਹੜਾ ਪਿੰਡ ਦੇ ਚਿੱਟੇ ਵੇਚਣ ਦੇ ਵਿੱਚ ਇੱਕ ਕਰਤੇ ਸਾਰਾ ਕੁਝ ਹੁਣ ਦੱਸੋ ਸਾਡੀ ਹੱਥ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਸਾਡੇ ਪਿੰਡ ਦੇ ਵਿੱਚੋਂ ਕੱਢਿਆ ਜਾਵੇ ਹਾਂ ਦੇਖਣਾ ਸਮਾਨ ਰਿਹਾਈ ਕਰਦੇ ਉਹਨਾਂ ਨੂੰ ਵੱਧ ਤੋਂ ਵੱਧ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਸਾਡੀ ਬੇਨਤੀ ਪ੍ਰਸ਼ਾਸਨ ਅੱਗੇ ਹੀ ਆ ਇਹ ਨਹੀਂ ਹੈਗਾ ਅੱਗੇ ਪਿੰਡ ਦੇ ਵਿੱਚੋਂ ਜਾਂ ਕੇ ਲੈ ਜਾਂਦੀ ਸੀ ਪੁਲਿਸ ਉਹਨਾਂ ਨੂੰ ਪਿੰਡ ਵਿੱਚੋਂ ਹੀ ਜਾ ਕੇ ਜੇ ਤੁਹਾਡੇ ਬੱਚੇ ਬਾਹਰ ਨੇ ਨਾ ਤਾਂ ਅਸੀਂ ਮਤਾ ਪਾਵਾਂਗੇ ਉਹਨੂੰ ਪਿੰਡੋਂ ਬਾਹਰ ਕੱਢਣ ਦਾ ਨੰਬਰ 2 ਤੇ ਮਤਾ ਮੇਰਾ ਇਹ ਹੋਊ ਜਿਹੜਾ ਵੀ ਪਿੰਡ ਵਿੱਚੋਂ ਉਹਨਾਂ ਦੀ ਜ਼ਮਾਨਤ ਕਰਾਊਗਾ ਚਾਹੇ ਜਰਨਲ ਦਾ ਕੋਈ ਵੀ ਕੈਟਾਗਰੀ ਨੂੰ ਸੰਬੰਧ ਰੱਖਦਾ ਕੋਈ ਵੀ ਪਾਰਟੀ ਨੂੰ ਬਲਾਕ ਕਰਦਾ ਉਹ ਬੰਦਾ ਆਪ ਦਾ ਸਾਰਾ ਪਰਿਵਾਰ ਲੈ ਕੇ ਪਿੰਡ ਛੱਡੂਗਾ